ਨੂੰ ਤੇ ਕੀਤਾ ਸੀਗਾ ਫੋਨ ਅੱਠ ਵਾਰੀ ਕਟਿਆ ਉਹ ਤਿੰਨ ਸਾਲਾਂ ਵਿੱਚ ਚਾਰ ਵਾਰੀ ਫੜਿਆ ਵੀ ਤੂੰ ਕਿੱਥੇ ਹੀ ਹਟਿਆ ਕਿੱਥੇ ਕੀ ਦੇ ਨਾਲ ਕਦੋਂ ਕਿਹੜੇ ਵੇਲੇ ਹੁੰਨਾ ਵੀ ਵੇ ਪਤਾ ਲੈਂਦੀ ਰਹਿੰਦੀ अजे हुई नी तसली ਤਸੱਲੀ होर ਹੋਰ ਬੋਲਣਾ ਵੀ ਮੈਂ ਕੁਝ ਨਹੀਂ ਕਹਿੰਦੀ मेरा साबर bakhera bhi main roina o lukeya kithe si tera loina mainu kisene nahi dassya main aap dekhya taan vi mann da nahi jatta jand koi na mainu shak pave gall ho rahi a vichon dil ki hoyi si mehndi je ajj hoyi ni tasalli jhooth hor bol laa ve ਕਦੇ ਭੁੱਲਾ ਚੋਂ ਕਦੇ ਆਈ ਚੋਂ ਉੱਟ ਅਜੇ ਵੀ ਪਈਆ ਤੇਰੀ ਲਾਈ ਚੋਂ ਜਿਹੜਾ ਮੇਰੇ ਤੋਂ ਚੋਰੀ ਤੂੰ ਹੁਣ ਦਿੱਤਾ ਸੀ ਉਲਟ ਝੜ ਜਾਣੇ ਸੂਟ ਦੀ ਕੜਾਈ ਚੋਂ ਮੇਰੀ ਐਲਵੀ ਦੀ ਜੈਕਟ ਮੈਂ ਪਿੱਛੋਂ ਸੀ ਪਛਾਣੀ ਉਹਦੇ ਪਾਇਆ ਸੀਗਾ ਫੈਂਟੀ ਜੇ ਅਜੇ ਹੋਈ ਨਹੀਂ ਤਸੱਲੀ ਝੂਠ ਹੋਰ ਬੋਲ ਨਾ ਯੱਕ ਨਾ ਹੋਈ ਬੇ ਤਬਾਂਟਾ ਹੋ ਗਿਆ ਤੇਰਾ ਝੂਠ ਮੇਰੀ ਗੱਲ ਉੱਤੇ ਝਾਂਟਾ ਹੋ ਗਿਆ ਵੇ ਮੈਂ ਤੇਰੇ ਤੇ ਲਵਾਏ ਸੀ ਸੀਟੀਵੀ ਕੈਮਰੇ ਆਇਆ ਹੁਣ ਵੀ ਤੂੰ ਉੱਥੋਂ ਅੱਧਾ ਕਾਂਟਾ ਹੋ ਗਿਆ ਜੀ ਰੇ ਐਵੇਂ ਬਦਨਾਮ ਗੱਲ ਕਾ ਤੋਰਾਂ ਜੀਆਂ ਦੇ ਦਸ ਪੱਲੇ ਰਹੀਓ ਪੈਂਦੀ ਜੇ ਅਜੇ ਹੋਈ ਨਾ ਵੀ ਮੈਂ ਕੁਝ ਨਹੀਂਓ ਕਹਿੰਦੀ